माननीय मुख्यमंत्री जी बहुत-बहुत धन्यवाद माननीय स्पीकर साहब ਜਿਹੜਾ ਪ੍ਰਸਤਾਵ ਆਦਿ ਲਿਆਂਦਾ गया ਕੇਂਦਰ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੁੱਧ ਫੈਡਰਲ ਸਟਰਕਚਰ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕ ਬਚਾਉਣ ਵਾਸਤੇ ਉਹਦੇ ਵਿੱਚ ਬਹੁਤ ਤੇ ਸੱਤਾਧਾਰੀ ਪਾਰਟੀ ਵੱਲੋਂ ਬੋਲੇ ਅਤੇ ਜ਼ਿਆਦਾਤਰ ਉਨ੍ਹਾਂ ਨੇ ਇਸ ਮਤੇ ਦੀ ਪ੍ਰੋੜਤਾ ਕੀਤੀ ਹੈ ਸਵਾਗਤ ਕੀਤਾ ਹੈ ਹੱਕ 'ਚ ਉਹਨਾਂ ਨੇ ਕਿਹਾ ਕੁਝੋ ਜਿਹਾ ਵੀ ਦਿੱਤੇ ਨੇ ਸੋ ਇਸ ਗੱਲ ਲਈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਵਿਰੋਧੀ ਪਾਰਟੀ ਦਾ ਖਾਸ ਤੌਰ ਤੇ ਕਿ ਤੁਸੀਂ ਮੇਰਾ ਹੌਸਲਾ ਬਧਾਇਆ ਇਸ ਗੱਲ 'ਚ ਕਿਉਂਕਿ ਇੰਡੀਵਿਜੂਅਲ ਦਿਨੀ ਇਹ ਲੜਾਈ ਆਪਣੀ ਸਾਰਿਆਂ ਦੀ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ पंजाब बहुत ਵਾਰੀ ਉੱਠਿਆ भी ਹੈ ਜਿੰਨੇ ਧੜ ਵੀ ਆਉਂਦੇ ਸੀ ਦਿੱਲੀ ਲੁੱਟਣ ਸਭ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨਾਲ ਉਹਨਾਂ ਦਾ ਮੁਕਾਬਲਾ ਹੁੰਦਾ ਸੀ ਇੱਕ ਵਾਰੀ ਜਾਣ ਵੇਲੇ ਇੱਕ ਵਾਰੀ ਦਿੱਲੀ ਲੁੱਟ ਕੇ ਜਦੋਂ ਆਉਂਦੇ ਸੀ ਉਹਨਾਂ ਸਿੜੇ ਸੋ ਸਾਡੇ ਖੂਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਪੰਜਾਬ ਤੇ ਕੋਈ ਬਹਿਸ ਚੱਲਦੀ ਸੀ ਤਾਂ ਮੈਂ ਬੋਲਦਾ ਰਹਾਂ ਤਾਂ ਇੱਕ ਮਿੰਟ ਮਿਲਦਾ ਸੀ 2 ਮਿੰਟ ਮਿਲਦਾ ਸੀ ਮਿਲਦੇ ਸੀ ਪਰ ਜੇ ਆਪਾਂ ਦੇਖੀਏ ਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਜੇ ਸਾਊਥ ਇੰਡੀਆ ਦੇ ਜਿਹੜੀ ਸਟੇਟਾਂ ਨੇ ਤਮਿਲਨਾਡੂ ਹੈ ਕੇਰਲ ਜਾਂ ਉੜੀਸਾ ਆਂਧਰਾ ਜਦੋਂ ਵੀ ਉਹਨਾਂ ਦੀ ਕੋਈ ਸਟੇਟ ਦੀ ਗੱਲ ਚੱਲਦੀ ਸੀ ਉਹ ਸਾਰੇ ਜਾਣੇ ਇਕੱਠੇ ਹੋ ਜਾਂਦੇ ਸੀ ਸਾਰੇ ਜਣ ਇਕੱਠੇ ਬੈਲ ਕੇ ਹੁੰਦੇ ਸੀ ਚਾਹੇ ਉਹਨਾਂ ਨੇ ਆਪਣੀ ਸਪੈਸ਼ਲ ਰਾਈਟਸ ਦੀ ਮੰਗ ਕਰਨੀ ਹੋਵੇ ਆਂਧਰਾ ਲਈ ਚਾਹੇ ਉਹਨਾਂ ਨੇ ਹਾਈਦਰਾਬਾਦ ਅਜਾਦੀ ਰਾਜਧਾਨੀ ਲਈ ਗੱਲ ਕਰਨੀ ਹੋਵੇ ਤਾਂ ਉਸ ਵੇਲੇ ਸਾਰੇ ਇਕੱਠੇ ਹੁੰਦੇ ਸੀ ਮੈਨੂੰ ਬਹੁਤ ਐਦਾਂ ਲੱਗਦਾ ਸੀ ਕਿ ਅਸੀਂ ਕਿਉਂ ਨਹੀਂ ਹੁੰਦੇ ਯਾਰ ਐਦਾਂ ਸਟੇਟ ਲਈ ਇਕੱਠੇ ਮੈਂ ਕਹਿੰਦਾ ਰਿਹਾ ਮੇਰੇ ਸਾਥੀਆਂ ਨੂੰ ਕਿ ਆਓ ਯਾਰ ਇਕੱਠੇ ਹੋ ਕੇ ਉਹ ਨਹੀਂ ਯਾਰ ਸਾਡੀ ਲਾਈਨ ਹੋਰ ਹੈ ਤੁਹਾਡੀ ਲਾਈਨ ਹੋਰ ਹੈ ਮੈਂ ਕਿਹਾ ਯਾਰ ਇੱਥੇ ਲਾਈਨ ਕਾਢ ਵਾਸਤੇ ਖਿੱਚਦੇ ਹੋ ਤੁਸੀਂ ਪੰਜਾਬ ਜਾ ਕੇ ਲੜ ਲਾਂਗੇ ਇੱਕ ਦੂਜੇ ਦੇ ਵਿਰੁੱਧ एक बार ਕੀ ਹੋਇਆ ਤਿੰਨ ਬੰਦੇ ਇੱਕ ਪਿੰਡ ਦੇ ਵਿੱਚ ਆਪੋ ਆਪਣੇ एक ਇੱਕ ਪਿੰਡ ਦੇ ਵਿਚਾਲੋਂ ਇੱਕ ਪਿੰਡ ਦੇ ਪਰਲੇ ਪਾਸੇ ਇੱਕ ਇਧਰਲੇ ਪਾਸਿਓਂ ਸਵੇਰੇ ਸਵੇਰੇ 4:3-5 ਵਜੇ ਖੇਤਾਂ ਨੂੰ ਜਾਣ ਲਈ ਬਾਹਰ ਨਿਕਲੇ ਕਾਲੀ ਬੋਲੀ ਨੇਰੀ ਆ के ਮੇਰੀ ਇੰਨੀ ਜ਼ਬਰਦਸਤ ਸੀ ਕਿ ਉਹ ਤਿੰਨੋਂ ਬੰਦੇ ਚੱਕ ਕੇ ਇੱਕ तो ਦੇਖਿਆ ਉਹਨਾਂ ਨੇ ਤਿੰਨਾਂ ਨੂੰ ਆਪਸ ਵਿੱਚ ਉਹ ਤਿੰਨੋਂ ਇੱਕ ਦੂਜੇ ਨਾਲ ਬੋਲਦੇ ਨਹੀਂ ਸੀ ਪਿੰਡ 'ਚ ਆਬੀਅਸਲੀ ਖੂਚ ਵੀ ਨਹੀਂ ਬੋਲੇ ਆਕਰ ਆਪਣੀ ਰੱਖੀ ਹਰੇਕ ਨੂੰ ਇਹ ਸੀ ਸਾਡੇ ਘਰ ਦੇ ਆਉਣਗੇ ਮੈਨੂੰ ਘਰ ਲੈਣਗੇ ਰਹਿ ਜਾਣਗੇ ਤਿੰਨੇ ਹੀ ਸੋਚਦੇ ਸੀ ਕੋਈ ਨਹੀਂ ਕਿ ਨਾ ਯਾਰ ਚਲੋ ਠੀਕ ਆ ਆਪਾਂ ਇੱਕ ਦੂਜੇ ਨਾਲ ਨਹੀਂ ਬੋਲਦੇ ਪਰ ਹੁਣ ਆਪਾਂ ਤਿੰਨੇ ਇਕੱਠੇ ਹੋ ਕੇ ਰੋਲਾ ਰੂਲਾ ਚੀਕਾ ਚੁਕਾ ਮਾਰ ਕੇ ਕੇਰਾ ਖੂਚੋ ਨਿਕਲ ਜੀਏ ਬਾਹਰ ਜਾ ਕੇ ਫੇਰ ਨਹੀਂ ਬੋਲਾਂਗੇ ਇੱਕ ਦੂਜੇ ਦੇ ਨਾਲ ਇੱਕ ਇੱਕ ਵਾਰੀ ਇਹ ਖੂਚੋ ਤਾਂ ਨਿਕਲੀਏ ਸੋ ਜਿਹੜਾ ਇਹ ਜਿਹੜਾ ਸਾਡੇ ਤੇ ਕੁਹਾੜਾ ਚੱਲ ਰਿਹਾ ਹੈ ਸਾਡੇ ਰਾਜਾਂ ਤੇ ਫਿਰ ਆਪਦੇ ਜਿਹੜੇ ਮੁੱਦੇ ਨੇ ਉਹ ਕਰ ਲਾਂਗੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ ਕਿ ਜਿੰਨੇ ਦਿਨ ਮਰਜ਼ੀ ਹਾਊਸ ਰੱਖ ਲਿਆ ਕਰੋ ਇਹ ਕੋ ਪਹਿਲਾ ਵਾਲਾ ਕੰਮ ਥੋੜੀ ਐ ਤੁਸੀਂ ਤਾਂ ਬਾਜਵਾ ਸਾਹਿਬ ਕਹਿੰਦੇ ਵੀ ਇੱਕ ਮੁੱਖ ਮੰਤਰੀ ਆਈ ਸੀ ਜਿਹਨਾਂ ਦਾ ਮੈਂ ਨਾਂ ਨਹੀਂ ਲੈਣਾ ਹਮਾਲ ਹੈ ਇੱਕ ਮੁੱਖ ਮੰਤਰੀ ਦਾ ਨਾਂ ਹੀ ਮਟਾਤਾ ਆਪਦੀ ਤਾਂ ਨੇ ਲਿਸਟ ਚੋਂ ਸੋ ਇਹੋ ਜਿਹੀ ਵੀ ਤੁਹਾਡੇ ਮੁੱਖ ਮੰਤਰੀ ਰਹ ਜਨੇ ਤੁਸੀਂ ਨਾ ਲੈਣਾ ਚਾਹੁੰਦੇ ਸਦਨ ਚ ਇਸੇ ਕਰਕੇ ਤੁਸੀਂ ਇੱਧਰਲੇ ਪਾਸੇ ਆਏ ਹੋ ਕਿਉਂਕਿ ਉਹਨੇ ਸਾਢੇ 4 ਸਾਲ ਉਹਨੇ ਸਾਢੇ 4 ਸਾਲ ਦਰਵਾਜ਼ੇ ਨਹੀਂ ਖੋਲੇ ਬਾਜਵਾ ਸਾਹਿਬ ਵੀ ਚਿੱਠੀਆਂ ਦਰਵਾਜ਼ੇ ਦੇ ਥੱਲੋਂ ਦੀ ਬਿਲ ਦੇ ਵਿੱਚ ਦੀ ਸਿੱਟ ਕੇ ਜਾਂਦੇ ਰਹੇ ਨੇ ਉਹ ਚੱਕ ਕੇ ਸਿੱਧੇ ਡਸਟਬਿਨ ਚ ਮਾਰਦੇ ਸੀ ਚਿੱਠੀਆਂ ਤੁਸੀਂ ਬਹੁਤ ਲਿਖੀਆਂ ਚਿੱਠੀਆਂ ਤੁਸੀਂ ਬਹੁਤ ਲਿਖੀਆਂ ਪਰ ਨਹੀਂ ਪੜੀਆਂ ਗਈਆਂ ਕੀ ਕਰੀਏ ਸੋ ਇਹ ਰਾਜਾਂ ਦੇ ਅਧਿਕਾਰ ਨੇ ਇਹਦੇ ਵਾਸਤੇ ਆਪਾਂ ਨੂੰ ਇਕੱਠੇ ਹੋਣਾ ਪਊਗਾ ਸਾਡੀ ਮਨਸ਼ਾ ਤੇ ਕੋਈ ਸ਼ੱਕ ਨਾ ਕਰੋ ਬੀਜੇਪੀ ਵਾਲੇ ਉੱਠੇ ਮਨਸ਼ਾ 'ਤੇ ਸ਼ੱਕ ਹੈ ਮੈਂ 나ਗਪੁਰੀ ਸੰਤਰੀ ਤਾਂ ਸੁਣੀ ਸੀ ਪਰ 나ਗਪੁਰੀ ਭਾਸ਼ਣ ਵਿਧਾਨ ਸਭਾ 'ਚ ਪਹਿਲੀ ਵਾਰ ਸੁਣਿਆ ਉੱਥੋਂ ਆਉਂਦਾ ਇਹਨਾਂ ਦਾ ਭਾਸ਼ਣ 나ਗਪੁਰ ਤੋਂ ਤੂੰ ਪੰਜਾਬ 'ਚ ਰਹਿੰਦੇ ਹੋ ਪੰਜਾਬ ਦਾ ਖਾਣਾ ਖਾਂਦੇ ਹੋ ਪੰਜਾਬ ਦਾ ਪਾਣੀ ਪੀਂਦੇ ਹੋ ਤੇ ਮੁੜ ਕੇ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਪੰਜਾਬ ਨਹੀਂ ਨਹੀਂ ਪੰਜਾਬ ਨੂੰ ਨਹੀਂ 80% ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਤੇ ਉਸ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ مار دتا گیا کچھ دن بعد حملے ਤੋਂ दो مہینے बाद مہینے بعد چٹھی ملی ایک منو کہ جی پنجاب سانوں 7.5 کروڑ روپیہ دے کرے کیونکہ اسی تھوڈی واسطے ملٹری بھیجی سی میں کہے جی کمال ہے میں سادھو سنگھ جی نال لیا پروفیسر سادھو سنگھ میرے نال سی اسی راجناج جی کول گئے اسی کہے جی 7.5 ਕਰੋੜ ਰੁਪਏ ਦੇ ਦਿੰਨੇ ਆ ਸਾਡੇ ਐਮਪੀ ਲਾਇਡ ਚੋਂ ਕੱਟ ਲਿਓ ਪਰ ਨਾਲ ਲਿਖੇ ਦੇ ਦੋ ਕਿ ਐਸੀ ਪੰਜਾਬ ਨੂੰ ਕਿਰਾਏ ਤੇ ਮਿਲਟਰੀ ਦਿੰਨੇ ਆ ਪੰਜਾਬ ਹਿੱਸਾ ਨਹੀਂ ਹੈਗਾ ਦੇਸ਼ ਦਾ ਸਭ ਤੋਂ ਪਹਿਲਾਂ ਬੰਦੂਕ ਦੀ ਗੋਲੀ ਸਾਡੀਆਂ ਛਾਤੀਆਂ ਤੇ ਵੱਜਦੀ ਹੈ ਕਿ ਪੰਜਾਬ ਨੇ ਮਤਲਬ ਇੰਡੀਆ ਤੋਂ ਪੰਜਾਬ ਨੇ ਇੰਡੀਆ ਤੋਂ ਮਿਲਟਰੀ ਧਾਰੀ ਲਈ ਫਿਰ ਮਾਫੀ ਚਾਹਤੇ असी याद ਕਰਾਈਏ मुड़के ਕੇ ਸਾਡੇ ਤੇ ਕੋਈ ਕਸਟ ਪੈ ਜੇ ਤੁਸੀਂ ਸਾਨੂੰ ਸਾਥੋਂ ਰੈਂਟ ਲਓ ਇਹ ਤੋਂ ਵੱਡਾ ਹੋਰ ਕੀ ਮਾਰ ਹੋ ਸਕਦੀ ਹੈ ਜੀ ਸਭ ਤੋਂ ਵੱਧ ਸਾਡੇ ਜਰਨੈਲ ਸਭ ਤੋਂ ਵੱਧ ਸਾਡੇ ਫੌਜੀ ਮੁੰਡੇ ਖਾਸ ਤੌਰ ਤੇ ਜਿਹੜੀ ਗੁਰਦਾਸਪੁਰ ਵਾਲੀ ਬੈਲਟ ਹੈ ਇੱਕ ਘਰ ਵੀ ਹੈ ਨਹੀਂ ਉਹ ਉਹਨੂੰ ਕਹਿੰਦੇ ਸਾਡਾ ਇਹ ਇੱਥੇ ਆ ਰੱਖਾਂਗੇ ਹੁਣ ਅਸੀਂ ਇੱਥੇ ਪੁਲਿਸ ਵਾਲਾ ਪੰਜਾਬ ਦਾ ਨਹੀਂ ਰਹਿ ਸਕਦਾ ਡੀਵੀਐਮਬੀ ਪਹਾੜਾ ਦੇ ਦੋ ਸਾਨੂੰ ਪੰਜਾਬ ਯੂਨੀਵਰਸਿਟੀ ਉਹਦੇ ਸਿੰਡੀਕੇਟ ਚ ਪਾ ਦਿਓ ਬੰਦੇ ਸਾਰੇ ਆਪਦੇ ਉਹ ਵੀ ਨਾ ਪੰਜਾਬੀ ਰਹਲੇ ਕਿਤੇ ਕੋਈ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਬਾਰੇ ਸੋਚ ਰਹੇ ਨੇ ਹੋਣ ਬਿਜਲੀ ਦਾ ਬਿੱਲ ਆਉਣ ਨੂੰ ਫਿਰਦੇ ਨੇ ਖੇਤੀ ਬੜੀ ਮੁਸ਼ਕਲ ਨਾਲ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾ ਕੇ ਬਚਾਈ ਹੈ ਤੇ ਪੰਜਾਬ ਉਹ ਵੀ ਨਹੀਂ ਹੈਗੇ ਸਾਡੇ ਕੋਲ ਤਾਂ ਪਾਣੀ ਸਾਡੇ ਉਹ ना ਹੋ ਗਏ रहा ਪੀਣ ਆ ਰਿਹਾ ਨਾ ਧਰਤੀ ਵਾਲਾ ਰਿਹਾ ਜਦੋਂ ਤਾਂ ਲੋੜ ਸੀ ਬਾਰੂ ਮੰਗਾਉਂਦੇ ਸੀ ਕਣਕ ਉਦੋਂ ਪੰਜਾਬ ਨੂੰ ਕਿਹਾ ਗ੍ਰੀਨ ਰੈਵਿਊਲੂਸ਼ਨ ਲੈ ਕੇ ਆਓ ਲਿਆਂਦਾ ਦੇਸ਼ ਦੇ ਭੰਡਾਰ ਭਰ ਚੌਲ ਚੂਲ ਪੂਰੇ ਹੋ ਗਏ ਦੂਜਿਆਂ ਛੱਤੀਸਗੜ ਉੜੀਸਾ ਤੇਲੰਗਣਾ ਇਹਨਾਂ ਦੀਆਂ ਜ਼ਮੀਨਾਂ ਚੱਲ ਪੀਆਂ ਹੁਣ ਮੌਲੇ ਵਧਵਾਉਂਗੇ ਸਾਨੂੰ ਛੱਡਣ ਲੱਗੇ ਨੇ ਕਹਿੰਦੇ ਨਾ ਥੋੜੇ ਤੋਂ ਕੁਝ ਨਹੀਂ ਚਾਹੀਦਾ ਸਾਸਤਰੀ ਕਾਲ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਥੱਲੋਂ 1 ਕਿਲੋ ਚੌਲ ਪੈਦਾ ਕਰਨ ਵਾਸਤੇ ਸਪੀਕਰ ਸਾਹਿਬ 3800 ਲੀਟਰ ਪਾਣੀ ਲੱਗ ਰਿਹਾ ਅਸੀਂ ਚੌਲ ਐਕਸਪੋਰਟ ਨਹੀਂ ਕਰ ਰਹੇ ਦੇਸ਼ ਨੂੰ ਅਸੀਂ ਪਾਣੀ ਐਕਸਪੋਰਟ ਕਰ ਰਹੇ ਮੈਂ ਪੰਜਾਬ ਦੀ ਗੱਲ ਕਰਦਾ ਜੀ ਪੰਜਾਬ ਦੀ ਗੱਲ ਕਰਦਾ ਜੀ ਬੈਠੋ ਹਾਊਸ ਨੂੰ ਚੱਲਣ ਦਿਓ ਬੈਠੋ ਬਾਈ ਮੈਂ ਪੰਜਾਬ ਦੀ ਗੱਲ ਕਰਦਾ ਕਿ ਕਿਵੇਂ ਸਾਦੂ ਖਾ ਗਏ ਧਰਤੀ ਮੈਂਬਰ ਸਾਹਿਬ ਹਾਊਸ ਨੂੰ ਚੱਲਣ ਦਿਓ ਭਰਾ ਬੋਲ ਰਿਹਾ ਜੋ ਕੁਝ ਵੀ ਤੇ ਬੋਲਿਆ ਜਾ ਰਿਹਾ ਹੋ ਰਿਕਾਰਡ ਨਾ ਕੀਤਾ ਜਾਵੇ ਅਸੀਂ ਅਸੀਂ ਬੋਲੀ ਜਾਣ ਦੋ ਉਹ ਬੋਲੀ ਜਾਣ ਦੋ ਕੋਲੀ ਸਾਹਿਬ ਬੋਲੀ ਜਾਣ ਦੋ ਬੋਲੀ ਜਾਣ ਦੋ ਬੋਲੋ ਬੋਲਦੇ ਰਹੋ ਹਾਂਜੀ ਸਪੀਕਰ ਸਾਹਿਬ ਮੈਂ ਇਹ ਕਹਿ ਰਿਹਾ ਸੀ ਕੱਲੂ ਫੋਟੋਸ਼ਪ ਜੂਗੀ ਠੀਕ ਹੈ ਠੀਕ ਹੈ ਜੀ ਡੱਬੀ ਵੀ ਲੱਗ ਜੂਗਾ ਤੁਸੀਂ ਬਾਹਰ ਬਹਿ ਉਹ ਬਹਿ ਰਾਣਾ ਜੀ ਰਾਣਾ ਜੀ ਪਹਿਲੇ ਦਿਨ ਮੇਰੇ ਹੱਥ ਦੇ ਵਿੱਚ ਹਾਊਸ ਨੂੰ ਚੰਗੀ ਤਰ੍ਹਾਂ ਚਲਾਉਣਾ ਸੀਮ ਸਿੰਘ ਸਾਹਿਬ ਇੱਕ ਮਿੰਟ ਸੀਮ ਸਿੰਘ ਸਾਹਿਬ ਇੱਕ ਮਿੰਟ ਕੀਮ ਸਿੰਘ ਕੀਮ ਸਿੰਘ ਵਕਤ ਰਾਣਾ ਜੀ ਕੀਮ ਸਿੰਘ ਵਕਤ ਤੁਸੀਂ ਕੁਝ ਨਹੀਂ ਬੋਲੋ ਕੀਮ ਬੇਨਤੀ ਕਰਦਾ ਕਿ ਹਾਊਸ ਨੂੰ ਚੱਲਣ ਦੇ ਇਹ ਡਿਊਟੀ ਹੈ ਕਿ ਹਾਊਸ ਚੰਗੀ ਤਰ੍ਹਾਂ ਚੱਲੇ ਸਾਰੇ ਮੈਂ ਸਾਰੇ ਮੰਤਰੀ ਸਾਹਿਬਾਂ ਬੇਨਤੀ ਕਰਦਾ ਰਾਣਾ ਇਸ ਤਰ੍ਹਾਂ ਦੀ ਤੁਸੀਂ ਮੈਂ ਸਬਟ੍ਰੈਕਸ਼ਨ ਕੀਤੀ ਲੈਣ ਲਈ ਮਜਬੂਰ ਹੋਵਾਂਗਾ ਦੁਆਰਾ ਫੇਰ ਅਗਰ ਇਸ ਤਰ੍ਹਾਂ ਦੀ ਇੰਟਰਫਰਕਸ਼ਨ ਕੀਤੀ ਗਈ ਮੈਂ ਸਭ ਤੋਂ ਅਖੇ ਲੈਣ ਲਈ ਮਜਬੂਰ ਹੋਵਾਂਗਾ ਇਹ ਪਹਿਲੀ ਵਾਰ ਹੋਇਆ ਅਗੇ ਤੁਸੀਂ ਉਹ ਮੈਂ ਨੰਰੀ ਰਿਮ ਅਗਰ ਦੁਆਰਾ ਇੰਟਰਫਰਕਸ਼ਨ ਕੀਤੀ ਗਈ ਤਾਂ ਮੈਨੂੰ ਨੇਮ ਕਰਨਾ ਪਏਗਾ ਮੈਂਬਰ ਸਾਹਿਬ ਨੂੰ ਜਦੋਂ ਸਦਨ ਦੇ ਨੇਤਾ ਬੋਲਦੇ ਤਾਂ ਕੋਈ ਵੀ ਨਹੀਂ ਬੋਲੇਗਾ ਅਮਨ ਜੀ ਬੈਠੋ ਤੁਸੀਂ ਤੁਸੀਂ ਬੈਠੋ ਬੈਠੋ ਸਾਰੇ ਸਾਰੇ ਮੈਂਬਰ ਸਤਿਕਾਰ ਨੂੰ ਬੇਨਤੀ ਹੈ ਬੈਠੋ ਜਦੋਂ ਸਜਣ ਦੇ ਨੇਤਾ ਬੋਲੇ ਤਾਂ कोई भी ਮੈਂਬਰ ਨਹੀਂ ਬੋਲੇਗਾ ਮੰਤਰੀ ਜੀ ਬੈਠੋ ਮੰਤਰੀ ਜੀ ਬੈਠੋ ਰਾਣਾ ਜੀ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਨੇਮ ਕਰਨਾ ਪਏਗਾ ਮੈਨੂੰ ਰਾਣਾ ਜੀ ਰਾਣਾ ਜੀ ਕਿਰਪਾ ਕਰਕੇ ਤੁਸੀਂ ਬੈਠੋ ਮੈਨੂੰ ਨੇਮ ਕਰਨਾ ਪਏਗਾ ਹਾਊਸ ਦਾ ਡੈਕਰਮ ਬਣਾ ਕੇ ਰੱਖਣਾ ਉਹ ਬੱਦ ਡੇਕਰ ਨੂੰ ਬਣਾ ਕੇ ਰੱਖਣਾ